ਐ ਸੋ ਜੇ ਉਹ ਅੱਜ ਤੱਕ ਮਾਈਕਲ ਫਰੀਦ ਦਾ ਕੀ ਹਾਲ ਆ ਫਿਰ ਛਾਲੇ ਮਾਈਕਲ ਫਰੀਦ ਨਹੀਂ ਮਾਈਕਲ ਫਰੀਦ ਰੁਕ ਲਾਉਣਾ ਫੋਨ ਉਹਨੂੰ ਲੱਗੀ ਹੋਵੇ ਲਾਲ ਪਰ ਆਉਂਦੇ ਆਖਿਆਲ ਇਤੋ ਯਾਰ ਜੋ ਪੁਰਾਣੇ ਤੇਰਾ ਪੁੱਛ ਬੈਠਿਆ ਅੱਜ ਵੀ ਤੂੰ ਰੱਚ ਦੀ ਵਰੀਦ ਕੋਟੀ ਲਈ ਟੁੱਟੀ ਪਿੱਛੋਂ ਨਹੀਂ ਤਾਂ ਕਿੱਥੇ ਚੱਕ ਹੁੰਦੀ ਗੱਲ ਤੇਰੀ ਵੀ ਸਹੇਲੀ ਕੋਈ ਆਗਦੀ ਤਾਂ ਹੋਣੀ ਤੇਰੀ ਵੀ ਸਹੇਲੀ ਕੋਈ ਆਗਦੀ ਤਾਂ ਹੋਣੀ ਸੱਚੇ ਆ ਗੰਦੀ ਤਾਂ ਤੂੰ ਵੀ ਹੋਵੇਂਗੀ ਕਿੰਨੇ ਸਾਲ ਹੋ ਗਏ ਯਾਰੀ ਟੁੱਟ ਗਈ ਨੂੰ ਗੰਦੀ ਤਾਂ ਤੂੰ ਵੀ ਹੋਵੇਂਗੀ ਕਿੰਨੇ ਸਾਲ ਹੋ ਗਏ ਯਾਰੀ ਟੁੱਟ ਗਈ ਨੂੰ ਸਰਦੀ ਦਸੰਬਰ ਤੋਂ ਆਉਂਦੇ ਹੁਣ ਯਾਦ ਤੈਨੂੰ ਸੋਹਣੀਏ ਕਥੌੜੀ ਵਾਲੇ ਕਾਲੇ ਸ਼ੀਸ਼ਿਆਂ ਚ ਟਾਈਟੈਨਿਕ ਜਿਹੀ ਨਿਕਦਾ ਭੁੱਲੇਗੀ ਤੂੰ ਮੈਨਿਵੇਂ ਨੀ ਪੂਰਨੀ ਭੁੱਲੇਗੀ ਤੂੰ ਮੈਨਿਵੇਂ ਨੀ ਪੂਰਨੀ ਸਰਦੀ ਦਸੰਬਰ ਤੋਂ ਆਉਂਦੇ ਹੁਣ ਯਾਦ ਤੈਨੂੰ ਸੋਹਣੀ ਇੱਕ ਟੂਰਨੀ ਓਏ ਹੋਏ ਕਾਲੇ ਸ਼ੀਸ਼ਿਆਂ ਚ ਟਾਈਟੈਨਿਕ ਜਿਹੀ ਨਿਕਦਾ ਭੁੱਲੇਗੀ ਤੂੰ ਮੈਨਿਵੇਂ ਨੀ ਪੂਰਨੀ ਇੰਨਾ ਖੁਸ਼ ਰੱਖ ਤੈਨੂੰ ਭੁੱਲਣਾ ਨਹੀਂ ਗਾਣਾ ਪੁੱਟ爱ਸ਼ ਕੇ ਦਾ ਹੱਥੀ ਚਾਹੇ ਫਟ ਗਈ ਤੂੰ ਖੇੜੀਦਾ ਤੂੰ ਵੀ ਹੋਵੇਂਗੀ ਤਗੇ ਓ ਰੋਣਾ ਰੋਣਾ ਰੋਣਾ ਰੋਣਾ ਰੋਣਾ ਰੋਣਾ ਤੂੰ ਲਾਲ ਟਣ ਲੈ ਕੇ ਲੱਭ ਲਈ ਓ ਲਾਲ ਲੱਭ ਲਈ ਨਹੀਂ ਸੱਚੇ ਵਰਗਾ ਯਾਰ ਨੀ ਤੇ ਆਉਣਾ ਲਾਲ ਟਣ ਲੈ ਕੇ ਲੱਭ ਲਈ ਨਹੀਂ ਸੱਚੇ ਵਰਗਾ ਯਾਰ ਨਹੀਂ ਤੇ ਆਉਣਾ ਬਾੜਾ ਨਹੀਂ ਤਾਂ ਥੋੜਾ ਤੰਗ ਕਰ ਦਿੱਤਾ ਹੁਣੇ ਤੈਨੂੰ ਮੇਰੀ ਕਲਮ ਦੇ ਵਾਲੇ ਗੀਤ ਤੱਪਦੀ ਹੋਵੇਗੀ ਜਦੋਂ ਕੋੜਾ ਬਣ ਯਾਦ ਵਿੱਚ ਕਰਦੇ ਕਲੇਜਾ ਠੰਡਾ ਸੀਤ ਨਹੀਂ ਕਰਦੇ ਕਲੇਜਾ ਠੰਡਾ ਸੀਤ ਨਹੀਂ ਬਾੜਾ ਨਹੀਂ ਤਾਂ ਥੋੜਾ ਤੰਗ ਕਰ ਦਿੱਤਾ ਹੁਣੇ ਮੇਰੀ ਜੋ ਕਲਮ ਵਾਲੀ ਗੀਤ ਨਹੀਂ ਓਏ ਹਾਏ ਤੱਪਦੀ ਹੋਵੇਗੀ ਜਦੋਂ ਕੋੜਾ ਬਣ ਯਾਦ ਵਿੱਚ ਕਰਦੇ ਕਲੇਜਾ ਠੰਡਾ ਕਿਨੂ